ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਆਏ ਆਂ ਜੀ ਫਿਰੋਜ਼ਪੁਰ ਸ਼ਹਿਰ 'ਚ ਖੜੇ ਆਂ ਜੀ ਦੁਪਹਿਰ ਦੇ ਕਰੀਬ 3:00 ਵੱਜ ਗਿਆ ਕੰਬੋਜ ਨਗਰ ਮੁਹੱਲਾ ਫਿਰੋਜ਼ਪੁਰ ਸ਼ਹਿਰ ਤੇ ਆ ਕੇ देख रहे हैं ਦੇਖ ਰਹੇ ਆਂ ਤੁਸੀਂ ਇਹ ਕਿਸੇ ਚੰਗੇ ਅਫਸਰਾਂ ਦਾ ਘਰ ਆ ਕਿਸੇ ਚੰਗੇ ਪੜ੍ਹੇ ਲਿਖੇ ਪਰਿਵਾਰ ਦਾ ਘਰ ਆ ਜਿਹਦੇ 'ਚ ਬਾਪੂ ਨਾਨਕ ਸਿੰਘ ਜਿਹੜਾ ਇਸ ਘਰ ਦਾ ਮਾਲਕ ਸੀ ਸਰਦਾਰ ਨਾਨਕ ਸਿੰਘ ਜੀ ਰਾਮਗੜੀਆ ਉਹ ਰਹਿੰਦੇ ਸਪੋਰਟਸ ਕੋਰਟ ਐ ਸਪੋਰਟਸ ਆਫਸਰ ਲੰਗਿਆ ਹੋਇਆ ਜਿਵੇਂ ਜਿਹੜੇ ਅੱਜ ਅੰਦਰ ਬਾਪੂ ਜੀ ਬੈਠੇ ਨੇ ਨਰਕ ਵਰਗਾ ਹਾਲਾਤ ਕੱਟ ਰਹੇ ਨੇ ਮੈਂਟਲੀ ਅਫਸੈਟ ਹੋ ਚੁੱਕੇ ਨੇ ਨਾ ਘਰੇ ਲਾਈਟ ਦਾ ਇੰਤਜ਼ਾਮ ਆ ਪਿਛਲੇ 18 20 ਸਾਲਾਂ ਤੋਂ ਨਾ ਪਾਣੀ ਦਾ ਇੰਤਜ਼ਾਮ ਆ ਘਰ ਦੇ ਵਿੱਚ ਹੱਥ ਧੋਣ ਨੂੰ ਵੀ ਪਾਣੀ ਹੈ ਨਹੀਂ ਗੁਰੂ ਘਰ ਚ ਜਾ ਕੇ ਪਾਣੀ ਪੀ ਕੇ ਆਉਂਦੇ ਨੇ ਜਾਂ ਲੈ ਆਉਂਦੇ ਨੇ ਉੱਥੋਂ ਬੋਤਲ ਭਰ ਕੇ ਇੱਥੇ ਅੰਦਰ ਦਸਿਆ भी ਇੱਥੇ ਇੱਕ ਬਜ਼ੁਰਗ हर ਗਰਮੀਆਂ ਚ ਹਰ ਸਿਆਲਾਂ ਦੇ ਵਿੱਚ ਇਸੇ ਤਰ੍ਹਾਂ ਹੀ ਤੁਰਿਆ ਫਿਰਦਾ ਨੰਗੇ ਪੈਰੀ ਭਰਾ ਵੀ ਉਹਦੇ ਮਦਦ ਕਰਨ ਲਈ ਪਹੁੰਚੇ ਕਈ ਵਾਰੀ ਉਹਨਾਂ ਦੇ ਨਾਲ ਵੀ ਨਹੀਂ ਜਾਂਦਾ ਵਿਆਹ ਹੋਇਆ ਹੋਇਆ ਬੱਚੇ ਆ ਵਾਈਫ ਆ ਉਹ ਵੀ ਆ ਪੜ੍ਹੇ ਲਿਖੇ ਨੇ ਨੌਕਰੀ ਕਰਦੇ ਨੇ ਸਰਕਾਰੀ ਨੌਕਰੀਆਂ ਦੇ ਨੇ ਉਹ ਵੀ ਮਦਦ ਕਰਨਾ ਚਾਹੁੰਦੇ ਆ ਭੈਣਾਵਾ ਜੀਜੇ ਆ ਉਹ ਵੀ ਪ੍ਰੋਫੈਸਰ ਆ ਪਰ ਕੋਈ ਵੀ ਮਦਦ ਨਹੀਂ ਕਰ ਪਾ ਰਿਹਾ अंदरी ਟੁਆਲੇਟ ਕਰਦੇ ਨੇ ਪਾਣੀ ਦਾ कोई ਇੰਤਜ਼ਾਮ ਨਹੀਂ ਅੰਦਰੀ ਰੋਟੀ रोटी ਰੋਟੀ रोटी पेंड़ ਵਿੱਚ ਇੱਥੇ ਲੈ ਕੇ ਦੁਕਾਨ ਤੋਂ ਬ੍ਰੈਡ ਵਗੈਰਾ ਖਾ ਲੈਂਦੇ कुछ ਉਹ ਵੀ ਕੁਝ ਦੁਕਾਨਾਂ ਤੇ ਇਹਨਾਂ ਨੇ ਭਰਾ ਨੇ ਕਿਹਾ ਹੋਇਆ ਵਾ ਵੀ ਪੈਸੇ ਨਹੀਂ ਇਹ ਤਾਂ ਲੈਣੇਗੇ ਪੈਸੇ ਉਹ ਹਿਸਾਬ ਕਰ ਜਾਂਦੇ ਨੇ ਆ ਕੇ ਜਾਂ ਆਪਣੇ ਆਪ ਭੇਜ ਦਿੰਦੇ ਨੇ ਆਹ ਘਰ ਮੱਲਾ ਨਵਸੀ ਸਾਰੇ ਅਸੀਂ ਇਕੱਠੇ ਹੋਏ ਆਂ। 2 ਡੇਢ 2 ਘੰਟਿਆਂ ਤੋਂ ਬਾਪੂ ਜੀ ਨੂੰ कोशिश कर रहे हैं देखो ਰਹੇ भी ਦੇਖੋ ਛੱਤ ਵੀ ਢੱਗਣ ਵਾਲੀ ਆ ਪਾਈਪ ਥੱਲੇ ਲਾ ਕੇ ਖੜਾਇਆ ਹੋਇਆ। ਕਿਸੇ ਟਾਈਮ ਵੀ ਇਹ ਜੜ ਜੜ ਕਰਦੀਆਂ ਛੱਤਾਂ ਢੱਗ ਸਕਦੀਆਂ। ਆ ਛੱਤਾਂ ਸਾਰੀਆਂ ਢੱਗੀਆਂ ਵੀ ਹੋਈਆਂ ਇੱਥੋਂ। ਆ ਵੀ ਛੱਤ। ਆ ਦੇਖੋ ਆ ਵੀ ਛੱਤਾਂ ਸਾਰੀਆਂ ਢੱਗੀਆਂ ਹੋਈਆਂ। ਆਹ। ਆ ਆ ਕਮਰਿਆਂ ਦੀਆਂ ਛੱਤਾਂ ਵੀ ਸਾਰੀਆਂ ਢੱਗ ਚੁੱਕੀਆਂ ਆ खंडर ਦੇ ਵਿੱਚ ਇੱਕ ਰਾਜਦੂਤ ਮੋਟਰਸਾਈਕਲ ਖੜਾ ਕਿਸੇ ਟਾਈਮ ਇਸ ਘਰ ਦੇ ਵਿੱਚ ਰਾਜਦੂਤ ਮੋਟਰਸਾਈਕਲ ਹੋਣਾ ਹੀ ਵੱਡੀ ਗੱਲ ਆ ਪੰਜਾਬ ਦੇ ਵਿੱਚ ਗਣਮੇ ਚੌਣਮੇ ਪਰਿਵਾਰਾਂ ਕੋਲੇ ਇਦਾਂ ਦੇ ਮੋਟਰਸਾਈਕਲ ਹੁੰਦੇ ਸੀ ਉਸ ਟਾਈਮ ਕੂਲਰ ਪਿਆ ਰਾਜਦੂਤ ਮੋਟਰਸਾਈਕਲ ਖੜਾ ਕਮਰੇ ਚ ਇੱਕ ਸਕੂਟਰੀ ਖੜੀ ਆ ਪੁਰਾਣਾ ਸਾਈਕਲ ਖੜਾ ਬੜੇ ਸੋਹਣੇ ਤਰੀਕੇ ਨਾਲ ਕਿਸੇ ਟਾਈਮ ਵਾਰਛਿਆਂ ਦੇ ਵਿੱਚ ਵੀ पाए ਪਾਏ ਹੋਇਆ ਛੱਤਾਂ उपर ਉੱਪਰ ਚਵਾਰਾ ਚਵਾਰੇ ਨੂੰ ਪੌੜ ਗਈ ਹੈ ਨਹੀਂ ਪੌੜੀਆਂ ਵੀ ਟੁੱਟ ਚੁੱਕੀਆਂ ਪਰ ਇੱਥੇ ਕੰਧਾਂ ਦੇ ਉੱਤੇ ਦੇਖੋ ਇੰਨਾ ਕੁਝ ਲਿਖਿਆ ਹੋਇਆ ਬਾਪੂ ਜੀ ਨੇ ਹਾਂ ਦੁੱਧ ਲਿਹਾਉਣਾ ਫਲਾਨਾ ਨੰਬਰ ਲਿਖੇ ਹੋਇਆ ਕਿੰਨੇ ਅੱਗੇ ਔਕਾਟ ਖਾਓ ਜੀ ਆ ਦੇਖੋ ਕੀ ਕੁਝ ਲਿਖਿਆ ਹੋਇਆ ਮੱਲੇ ਦੀਆਂ ਬੀਬੀਆਂ ਸਾਰੇ ਬੰਦੇ ਇਹੀ ਕਹਿੰਦੇ ਆ ਵੀ ਬਾਪੂ ਜੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਬੀਏ ਬੀਐਸਐਨਐਲ ਦੇ ਵਿੱਚੋਂ ਰਿਟਾਇਰ ਹੋਏ ਹੋਏ ਨੇ ਜੇ ਰਿਟਾਇਰ ਹੋਏ ਨੇ ਤੇ ਆਹ ਹਾਲਾਤ ਦੇ ਵਿੱਚ ਇਹ ਇੱਥੇ ਘਰ ਚ ਰਹਿੰਦੇ ਨੇ ਆਹ ਇੱਕ ਕਮਰਾ ਇੱਥੇ ਆ ਦੇਖੋ ਸਮਾਨ ਪਿਆ ਲੋਹੇ ਦਾ ਸਾਰਾ ਜਿਵੇਂ ਮਿਸਤਰੀ ਪਰਿਵਾਰਾਂ ਦੇ ਆਹ ਖਰਾ ਦਾ ਪੁਰਾਣੀ ਆਰਾ ਪਿਆਵਾ ਆਹ ਇੱਥੇ ਸੁਣਦੇ ਨੇ ਆ ਦੇਖੋ कि ਕਿੱਦਾਂ ਗਲੀਆਂ ਪਈਆਂ ਆ ਪੇਟੀਆਂ ਦੇਖੋ ਕਿਵੇਂ ਇਦਾਂ ਮੁੱਧੀਆਂ ਟੇਡੀਆਂ ਘੜੀਆਂ ਪਈਆਂ ਆ ਗੰਦੇ ਕੱਪੜੇ ਆ ਬਾਪੂ ਦੇ ਆ ਵਿੱਚੇ ਹੀ ਲੈਟਰਨ ਪਈ ਆ ਆ ਦੇਖੋ ਪੇਟੀ ਦੇ ਵਿੱਚ ਵੀ ਟਾਇਲਟ ਭਰੀ ਪਈ ਆ ਇੱਧਰ ਵੀ ਸਾਰੀਆਂ ਆ ਸਕੂਟਰੀ ਖੜੀ ਗਲੀ ਪਈ ਆ ਆ ਸਾਈਕਲ ਗਲਿਆ ਪਿਆ ਵਾ ਤੇ ਕੁੱਲ ਮਿਲਾ ਕੇ ਟੈਲੀਫੋਨ ਡਿਪਾਰਟਮੈਂਟ ਦੇ ਵਿੱਚ ਜੇਈ ਸੀਗੇ ਤੇ ਅੱਜ ਹਾਲਾਤਾਂ ਤਾਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਅਮਰਧਾਰੀ ਗੁਰੂ ਦੇ ਸਿੰਘ ਨੇ ਪੈਰ ਵੀ ਇੱਕ ਸੁੱਜਿਆ ਪਿਆ ਬਾਪੂ ਜੀ ਦਾ ਤੇ ਇਦਾਂ ਹੀ ਕਿਸ਼ਾਰੇ ਦੇ ਵਿੱਚ ਇਸੇ ਤਰ੍ਹਾਂ ਹੀ ਆ ਸ਼੍ਰੀ ਸਾਹਿਬ ਪਾਇਆ ਸ਼ਨਾਨ ਕਿ ਤੜਾ ਹੱਥ ਵੀ ਕਾਲੇ ਹੋਏ ਪਏ ਆ ਪੈਰ ਵੀ ਕਾਲੇ ਹੋਏ ਪਏ ਆ ਬਹੁਤ ਸਮੇਂ ਤੋਂ ਇਦਾਂ ਹੀ ਰਹਿ ਰਹੇ ਨੇ ਮhalla ਇਹਨਾਂ ਨੇ ਵੀ ਇਹੀ ਬੇਨਤੀ ਕੀਤੀ ਇਹਨਾਂ ਦਾ ਭਰਾ ਵੀ ਬਾਈ ਜੀ ਬਹੁਤ ਮਿਹਰ ਆਏ ਇਹਨਾਂ ਦੀ ਮਦਦ ਲਈ ਬਹੁਤ ਮਿਹਰ ਕਿਉਂਕਿ ਇਧਰ ਇੱਕ ਮਿੰਟ ਮਾਣਾ ਕਰ ਲੈ ਦੇਖ ਲਿਓ ਬਾਅਦ ਚ ਤੁਸੀਂ ਇਹਨਾਂ ਦੇ ਭਰਾ ਦੇ ਦੋਸਤੋਂ ਹਾਂਜੀ ਹਾਂਜੀ ਠੀਕ ਹੈ ਜੀ ਉਹ ਭਰਾ ਕਿੱਥੇ ਰਹਿੰਦੇ ਨੇ ਉਹ ਬੁਆਣੀ ਹਰਿਆਣਾ ਨੇ ਹਰਿਆਣਾ ਵਿੱਚ ਮਾਨ ਨੇ ਉਹ ਕੀ ਕੰਮ ਕਰਦੇ ਨੇ ਉਹ ਕੁਝ ਲੜਾਈ ਨੇ ਆਹ ਸਪੋਰਟਸ ਦੇ ਵਿੱਚ ਹੋਕੀ ਦੇ ਵਿੱਚ ਕੋਚ ਸੀਗੇ ਤੇ ਜਿਹੜੇ ਕਿ ਉਹ ਅਫਸਰ ਸੀ ਵਧੀਆ ਉਹ ਵੀ ਹਾਂਜੀ ਤੇ ਹੁਣ ਬਾਈ ਜੀ ਇਹ ਜਾਂਦੇ ਨਹੀਂ ਉਹਨਾਂ ਨਾਲ ਜਦੋਂ ਵੀ ਆਉਂਦੇ ਨੇ ਲੈਣ ਨਹੀਂ ਜੀ ਉਹ ਦੋ ਜਿਗਾਇਨੇ ਤੇ ਬੈਠ ਕੇ ਰਹੇਗੇ ਉਹ ਤੋਂ ਬਾਅਦ ਫੇਰ ਉਹ ਛੱਡਿਆ ਲੀ ਫੇਰ ਭੱਜਿਆ ਨਾ ਨਹੀਂ ਬਿਲਕੁਲ ਹੱਥ ਵੀ ਲਾਉਣੀ ਨਹੀਂ ਜਾਉਂਦਾ ਅੱਛਾ ਜੀ ਸ਼ਾਉਂ ਨਹੀਂ ਕਰਦੇ ਕੱਪੜੇ ਵੀ ਇਹਨਾਂ ਦਾ ਵਿਆਹ ਵੀ ਹੋਇਆ ਹੈ ਹਾਂ ਜੀ ਹਾਂ ਜੀ ਬੱਚੇ ਹੈਗੇ ਇੱਕ ਮੁੰਡਾ ਜੀ ਉਹ ਵੀ ਕਰ ਲਈਏ ਪਾਸੇ ਰਹਿੰਦੇ ਰਹਿੰਦੇ ਰਹਿੰਦੇ ਉਹਦੇ ਨਾਲ ਪਾਸੇ ਉਹਨਾਂ ਕੋਈ ਨਹੀਂ ਜਾਂਦੇ ਤੇ ਇਹਨਾਂ ਦੀ ਭੈਣਾ ਕੀ ਕਰਦੇ ਆ ਭੈਣਾ ਵੀ ਟੀਚਰ ਸੀ ਜਿਹੜੇ ਇੱਕ ਮਤਲਬ ਬੁਲਾਇਆ ਸੀ ਸਰਕਾਰੀ ਟੀਚਰ ਜੀ ਉਹ ਵੀ ਕਿ ਡੈਥ ਹੋ ਗਈ ਉਹਨਾਂ ਦੀ ਤੇ ਜਿਹੜਾ ਜੀ ਜੋ ਪ੍ਰੋਫੈਸਰ ਡਾਇਰੈਕਟ ਲੰਘੂ ਜੂ ਜਲਵਲ ਬਣੀ ਕਿੱਥੇ ਜੀ ਹੋਰ ਡੈਰ ਹੋੜੇ ਉਹ ਕਰੇ ਰਹਾ ਪੈਨਸ਼ਨ ਵਾਲੇ ਜੀ ਫਾਈਨਲ ਹੋਣੀ ਹੈ ਇੱਥੇ ਇੱਥੇ ਫਾਈਨਲ ਕੋਲ ਨੇ ਇੱਥੇ ਸਰਦ ਤੇ ਨਵਾਂ ਇਹ ਕਰਕੇ ਨਾ ਇਹਨੂੰ ਮਰਜੀ ਪੁੱਛਾ ਤਮਾਨ ਪ੍ਰੋਫੈਸਰ ਤਮਾਨ ਪ੍ਰੋਫੈਸਰ ਤਮਾਨ ਚਲੋ ਅਸੀਂ ਉਹਨਾਂ ਦਾ ਵੀ ਪਤਾ ਕਰਦੇ ਆ ਯਾਨੀ ਕਿ ਉਹ ਵੀ ਸਾਰੇ ਚਾਹੁੰਦੇ ਆ ਵੀ ਉਹ ਵੀ ਨਹੀਂ ਚਾਹੁੰਦੇ ਰਹਿਣ ਦੇਖੋ ਮਹੱਲਾ ਨਿਵਾਸੀ ਨੇ ਵੀਰੇ ਹੋਣੀ ਸਾਨੂੰ ਇਹਨਾਂ ਨੇ ਵੀ ਦੱਸਿਆ ਵੀਡੀਓ ਬਣਾ ਕੇ ਭੇਜੀ ਸਾਡੀ ਟੀਮ ਦੇ ਮੈਂਬਰ ਨੇ ਪ੍ਰੋਫੈਸਰ ਸਾਹਿਬ ਇਹ ਪੜਾਉਂਦੇ ਨੇ ਤੁਸੀਂ ਕਿੱਥੇ ਪੜਾਉਂਦੇ ਸਕੂਲ ਗਰਲਸ ਸਕੂਲ ਦੇ ਵਿੱਚ ਪੜਾਉਂਦੇ ਨੇ ਸਾਡੀ ਟੀਮ ਦੇ ਮੈਂਬਰ ਨੇ ਬਾਈ ਜੀ ਇਹਨਾਂ ਦੀ ਡਿਊਟੀ ਲਈ ਜੇ ਸਾਨੂੰ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਫਿਰ ਇਹਨਾਂ ਨੇ ਵੀ ਸਾਰੀ ਜਾਣਕਾਰੀ ਲੈ ਕੇ ਸਾਨੂੰ ਦੱਸਿਆ ਵੀ ਹਾਲਾਤ ਬਹੁਤ ਮਾੜੇ ਨੇ ਸਰਦਾਰ ਜਿੰਦਰ ਸਿੰਘ ਜੀ ਦੇ ਫਿਰ ਇਹਨਾਂ ਦੇ ਗੁਆਂਢ ਆ ਮਹੱਲੇ ਦੇ ਵਿੱਚੋਂ ਆ ਪਿਆਣਾ ਸਾਡੀ ਆਂਟੀ ਹੋਣੀ ਆਂਟੀ ਜੀ ਕਿੱਦਾਂ ਇਦਾਂ ਹੀ ਰਹਿੰਦੇ ਨੇ ਬਾਪੂ ਜੀ ਇਦਾਂ ਨੂੰ ਹੋਰ ਵਿੱਚ ਕਦੇ ਨਹੀਂ ਨੇ ਹਾਂਜੀ ਗਲਤ ਨੰਬਰ ਕੀ ਨੰਬਰ ਲੈ ਲਿਆ ਕਦੇ ਨਹੀਂ ਨਾ ਵੇਖਿਆ ਮਤਲਬ ਕਿ ਆਪਾਂ ਮਤਲਬ ਸਾਤ ਸਭਾਈ ਨੰਬਰ ਇਹ ਐਕਸਟਰਾ ਗੰਦੇ ਬੰਦੇ ਨਾ ਕੱਪੜੇ ਹਾਂ ਕਿ ਇਹਨਾਂ ਨੂੰ ਕੁੱਟੀਆਂ ਚੱਪਲਾਂ ਨਾਲ ਪਾਉਂਦੇ ਨੇ ਨਾ ਨੈਟਵਰਲਡ ਕੋਲ ਅੱਛੇ ਪੰਚਾਇਤ ਕਰਵਾਉਂਦੇ ਨੇ ਅੱਛਾ ਜੀ ਇਹ ਬਦਾ ਨੇ ਲੈਟਰ ਨੀ ਵੀ ਵਿੱਚ ਨਿਕਲੀ ਆਉਂਦੀ ਕਦੀ ਓਹੋ ਹਾਂ ਗੁਰਦਰਾ ਸਾਹਿਬ ਚਾਂਦਨੀ ਕੋਲ ਨਾਲ ਆਪਣਾ ਗੁਰਦਰਾ ਸਿੰਘ ਸਭਾ ਉੱਥੇ ਜਾਣ ਕੇ ਜਾਂਦੇ ਤੇ ਬਾਰ ਨਾਲ ਕੇ ਟੁੱਟੀਆਂ ਕਹਿਣਗੇ ਵੀ ਮਦਦ ਵਾਸਤੇ ਜਾਂ ਕੁਝ ਵੀ ਲਾਉਂ ਲਾਂ ਤਾਂ ਆਪ ਇਹ ਤੁਸੀਂ ਕਹਤਾ ਵੀ ਆ ਜਾ ਪ੍ਰੋਟੀਨ ਸ਼ੱਕ ਲਓ ਹਾਂ ਹੋ ਜਾਨੀ ਆ ਕੋਈ ਕੋਈ ਨਹੀਂ ਤੇ ਆ ਪੰਜ ਦਿਨ ਮੈਂ ਖੁਦ ਕਿਹਾ ਸੀ ਚਪਲਾਂ ਟੁੱਟੀਆਂ ਪਈਆਂ ਲੈ ਦੇ ਵੀ ਮੈਂ ਕਿਸੇ ਤੋਂ ਹੈਲਪ ਲਾਵਾਂ ਇਹ भी ਨਹੀਂ ਅਸੀਂ ਵੀ ਆ ਕੇ 2 2.5 ਘੰਟੇ ਬਹੁਤ ਕੋਸ਼ਿਸ਼ ਕਰੀ ਵੀ ਕਿਸੇ ਗੱਲ ਤੇ ਬਾਪੂ ਜੀ ਨਹੀਂ ਆ ਰਹੇ ਸਾਨੂੰ ਡੰਡਾ ਲੈ ਕੇ ਵੀ बड़ी ਪਏ ਗੁੱਸਾ ਵੀ ਹੋ ਗਿਆ ਬੜੀ ਮੁਸ਼ਕਲ ਦੇ ਨਾਲ ਬਾਪੂ ਜੀ ਨੂੰ ਹੰਡਾ ਕੀਤਾ ਕਿਉਂਕਿ ਇੱਕ ਇਨਸਾਨ ਚਾਹੁੰਦਾ ਵਾ ਵੀ ਮੈਂ ਆਪਣੀ ਜ਼ਿੰਦਗੀ ਜਿੱਦਾਂ ਮਰਜੀ ਜਿਊਵਾਂ ਮੈਂ ਐਸੀ ਤਰ੍ਹਾਂ ਜਿਉਣੀ ਚਾਹੁੰਨਾ ਚਾਹੇ ਮੈਂ ਭੁੱਖਾ ਸੋਵਾਂ ਚਾਹੇ ਮੈਂ ਨੰਗਾ ਸੋਵਾਂ ਚਾਹੇ ਮੇਰੇ ਕੋਲ ਪਾਣੀ ਹੈ ਕੋਈ ਆ ਕੇ ਕਹੇ ਨਾ ਵੀ ਮੈਂ ਤੁਹਾਡੀ ਹੈਲਪ ਕਰਨੀ ਚਾਹੁੰਦਾ ਕਿਸੇ ਤੋਂ ਹੈਲਪ ਨਹੀਂ ਲੈਂਦੇ ਮਦਦ ਕਿਸੇ ਤੋਂ ਨਹੀਂ ਲੈਂਦੇ ਹਾਂ ਹਾਂ ਜੀ ਕਿਸੇ ਕੋਲ ਨਹੀਂ ਬਾਕੀ ਕੋਚ ਨੂੰ ਕਹਿਤਾ ਬਿਲਕੁਲ ਕਿਸੇ ਕੋਲੋਂ ਵੀ ਮਦਦ ਨਹੀਂ ਲੈਂਦੇਗੇ ਤੇ ਚਰਨਜੀਤ ਸਿੰਘ ਇਹਨਾਂ ਦੇ ਭਰਾ ਦਾ ਨਾਮ ਆ ਜੀ ਉਹ ਕੋਚ ਨੇ ਬਿਬਾਣੀ ਹਰਿਆਣਾ ਦੇ ਤੇ ਇਹਨਾਂ ਕੋਲੇ ਵੀ ਉਹਨਾਂ ਦਾ ਹੁਣ ਨੰਬਰ ਲੇਟੈਸਟ ਨਹੀਂ ਹੈਗਾ ਵੀ ਜਿਹੜਾ ਉਹਨਾਂ ਦਾ ਨੰਬਰ ਲੱਗ ਸਕੇ ਤੇ ਉਹਨਾਂ ਨੇ ਜਿਵੇਂ ਉਹਨਾਂ ਨੇ ਦੱਸਦੇ ਨੇ ਵੀ ਬ੍ਰੈਡ ਬਰੋਡ ਖਾਂਦੇ ਨੇ ਰੋਟੀ ਪਾਣੀ ਉਹਨਾਂ ਨੇ ਇਹਨਾਂ ਦੇ ਬ੍ਰਦਰ ਨਹੀਂ ਕਿਹਾ ਹੈ ਦੁਕਾਨ ਵਾਲਿਆਂ ਨੂੰ ਵੀ ਤੁਸੀਂ ਦੇ ਦਿਆ ਕਰੋ ਹਾਂ ਉਹ ਪੈਸੇ ਦੇਣੀ ਜਾਂਦਾ ਪੜ ਜਾਂਦਾ ਪੈਸੇ ਦੇ ਕਿਉਂ ਜਾਂਦੇ ਜੀ ਉਹ ਜੇ ਪਰਦਾ ਸੱਚਾ ਦੇ ਕੇ ਕਹ ਕੇ ਉਹ ਗਏ ਨੇ 32% ਦੇ ਲੈਂਦੇ ਉਹ ਕਹਿੰਦੇ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਪ੍ਰੋਵਾਈਡ ਕਰਵਾਓ ਪ੍ਰੋਵਾਈਡ ਕਰਵਾਓ ਪਰ ਪੈਸੇ ਨਾਲ ਪਹਿਲੇ ਦੇਖੇ ਜਾਂਦੇ ਨੇ ਦੇਖੇ ਜਾਂਦੇ ਨੇ ਯਾਨੀ ਜਿਹੜੇ ਇਹਨਾਂ ਨੇ ਰਿਸ਼ਤੇ ਜਾਨੇ ਪੈਸਾ ਪੁੱਛਾ ਵੀ ਚਾਹੀਦਾ ਤੇ ਉਹਨਾਂ ਨੇ ਦੇ ਦੇਣਾ ਯਾਨੀ ਕਿ ਪਰੇ ਕਿਸੇ ਤੋਂ ਕੋਈ ਚੀਜ਼ ਨਹੀਂ ਲੈਂਦੇ ਆਪ ਦਾ ਬ੍ਰੈਡ ਖਾ ਲਿਆ ਰੋਟੀ ਲੈ ਕੇ ਡਬਲ ਰੋਟੀ ਖਾ ਲਈ ਕੁਝ ਵੀ ਨਹੀਂ ਕੀਤਾ ਕਿਸੇ ਨੂੰ ਕੋਈ ਕੁਝ ਨਹੀਂ ਤੇ ਪਰ ਅੱਜ ਸਾਨੂੰ ਗੁਰੂ ਨੇ ਡਿਊਟੀ ਲਈ ਆ ਅਸੀਂ ਬਾਪੂ ਜੀ ਨੂੰ ਇੱਥੋਂ ਆਪਣੇ ਨਾਲ ਸੁਪਨਿਆਂ ਅੱਜ जून ਦੇ ਮਹੀਨੇ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਸਾਰਿਆਂ ਨੂੰ ਪਤਾ ਤੇ ਇਹਨਾਂ ਨੇ ਜਿਹੜੀ ਨੌਕਰੀ ਛੱਡੀ ਸੀਗੀ 1984 ਦੇ ਵਿੱਚ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਨੌਕਰੀ ਛੱਡਤੀ ਸੀਗੀ ਕਿਉਂਕਿ ਹਰਮੰਦਰ ਸਾਹਿਬ ਤੇ ਜਦੋਂ ਅਟੈਕ ਹੋਇਆ ਇਹਨਾਂ ਨੂੰ ਦੁੱਖ ਲੱਗੇ ਇਹਨਾਂ ਨੂੰ ੱਤਕਾ ਲੱਗੇ ਇਸ ਗੱਲ ਦਾ ਉਦੋਂ ਤੋਂ ਹੀ ਇਹ ਦਿਮਾਗੀ ਵੀ ਥੋੜੇ ਜੌਬ ਛੱਡਣ ਤੋਂ ਬਾਅਦ ਅਫਸੈਟ ਹੋ अपने बच्चे ਪਰਿਵਾਰ ਨੂੰ ਸਾਰਿਆਂ ਨੂੰ ਛੱਡਤਾ ਤੇ ਅੱਜ ਇਸ ਗੱਲ ਦਾ ਸਾਨੂੰ ਬੜਾ ਮਾਣ भी गुरु ਗੁਰੂ ने ਨੇ ड्यूटी लाई ਲਈ ਆ ਜਿਹਨਾਂ ਦੀ ਸੇਵਾ ਕਰਨ ਦੀ ਜੂਨ ਦਾ ਮਹੀਨਾ ਚੱਲਦਾ ਖੱਲੂਘਾਰਾ ਦਿਵਸ ਅਸੀਂ ਮਨਾਉਣ ਆਲੇ ਆ ਕੁਝ ਦਿਨਾਂ ਦੇ ਵਿੱਚ ਸਾਡੇ ਕੋਲੇ ਹਰ ਰੋਜ਼ ਅਖਬਾਰਾਂਆਂ ਰਹੀ ਖਬਰਾਂ ਦੇ ਵਿੱਚ ਦੁਨੀਆ ਤੋਂ ਪਤਾ ਲੱਗਦਾ ਵੀ ਕਿਵੇਂ-ਕਿਵੇਂ ਉਸ ਉਹਨਾਂ ਤਸਵੀਰਾਂ ਨੂੰ अपनी ਨੇ ਆਪਣੀ ਅੱਖਾਂ ਨਾਲ ਦੇਖਿਆ ਹੋਇਆ ਉਸ ਟਾਈਮ ਗੁਰੂ ਸਾਹਿਬ ਦੀ ਬੇਅਦਬੀ ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਇਹਨਾਂ ਦੇ ਦਿਲ ਦੇ ਉੱਤੇ ਜਿਹੜੀਆਂ ਉਸ ਟਾਈਮ ਦੀਆਂ ਛੱਪੀਆਂ ਹੋਈਆਂ ਤਸਵੀਰਾਂ ਵਾਂ ਜਿਹਦੇ ਸਦਕਾ ਇਹਨਾਂ ਨੇ ਆਪਣੀ ਨੌਕਰੀ ਛੱਡਤੀ ਸੀ ਆਪਣਾ ਅਸਤੀਫਾ ਦਿੱਤਾ ਸੀ ਤੇ ਅੱਜ ਇਹਸ ਹਾਲਾਤ ਚ ਸਾਡੇ ਸਿਸਟਮ ਨੂੰ ਇਹਨਾਂ ਦੇ ਨਾਲ ਕੋਈ ਲਿੰਕ ਨਹੀਂ ਕੋਈ ਵਾਸਤਾ ਨਹੀਂ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਾਸੇ ਪੀਵੇ ਉਹਨਾਂ ਦਾ ਤਾਂ ਇਹੀ ਕੰਮ ਆ ਵੀ ਅਸੀਂ ਆਪਦੀ ਜ਼ਿੰਦਗੀ ਉਸੇ ਤਰੀਕੇ ਨਾਲ ਜਿਉਣੀ ਜਾਣੀ ਉਹਨਾਂ ਨੂੰ ਆਪਦੀਆਂ ਲੀਡਰੀਆਂ ਚਮਕਾਉਣ ਤਿੱਕਰ ਆਪਦੀਆਂ ਆਫਸਰੀਆਂ ਵਧਾਉਣ ਤਿੱਕਰ ਮਤਲਬ ਆ ਪਰ ਇਸ ਤਰ੍ਹਾਂ ਦੇ ਬਜ਼ੁਰਗ ਇਸ ਤਰ੍ਹਾਂ ਦੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੇ ਕੌਮ ਦੀ ਖਾਤਰ ਇੱਡਾ ਵੱਡਾ ਤਿਆਗ ਕੀਤਾ ਹੋਵੇ ਇਹ ਐਨ ਰੋਲਨ ਇਹਨਾਂ ਨੇ ਉਸ ਟਾਈਮ ਨੌਕਰੀ ਛੱਡੀ ਪਰ ਅੱਜ ਆਖ ਮੈਂ ਜਾ ਦਿੱਤਾ ਸੀ ਉਹਨਾਂ ਨੂੰ ਉਸ ਟਾਈਮ ਛੱਡੀ ਹੋਈ ਨੌਕਰੀ ਦਾ ਤੇ ਅੱਜ ਅਸੀਂ ਬਾਪੂ ਰਜਿੰਦਰ ਸਿੰਘ ਜੀ ਦੇਖੋ ਇੱਕ ਤੁਹਾਡੇ ਪੁੱਤ ਬਣ ਕੇ ਇੱਕ ਬੇਨਤੀ ਕਰਨ ਆ ਉਹ ਇਹ ਦੱਬੇਲ ਤੇ ਕਰੋ ਉਹੀ ਆਲੇ ਨਾਲ ਨੇ ਮੇਰਾ ਬਾਪੂ ਬਣ ਮਾ ਉਹਨਾਂ ਦੇ ਦੇਖੋ ਬਾਪੂ ਕਿੰਨੇ ਸਮੈਲ ਆਉਂਦੀ ਆ ਲੈਟਰੀ ਉਹਦੇ ਹੱਥਾਂ ਦੇ ਵਿੱਚ ਉਹ ਲੈਟਰੀ ਦਾ ਮਸਕ ਮਾਰਦਾ ਰਾਜਾ ਭਿੰਦਰ ਸਿੰਘ ਮਹਾਰਾਜਾ ਰਾਜਾ ਭਿੰਦਰ ਸਿੰਘ ਦਿੱਲੀ ਵਾਲਿਆਂ ਨੇ ਮੈਂ ਹੱਥਾਂ ਦੇ ਵਿੱਚ ਉਹ ਮੈਨੂੰ ਬਾਇਓ ਡਾਟਾ ਦੇਣਗੇ ਉਹ ਐਤੋਂ ਤੋਂ ਲੈ ਕੇ ਜਦੋਂ ਦਾ ਮੈਂ ਜੰਮਿਆ ਤੁਹਾਨੂੰ ਤੋਂ ਸਾਰਾ ਬਾਇਓ ਡਾਟਾ ਦੇਣਗੇ ਠੀਕ ਹੈ ਬਾਪੂ ਦੇ ਹੱਥਾਂ ਦੇ ਕਾਰਾਂ ਦੇ ਮੇਰੀ ਨਿੱਜੀ ਦੇ ਵਿੱਚ ਮੇਰੇ ਹੱਥ ਕਾਲੇ ਨਹੀਂ ਹੋਣਗੇ ਤੇ ਹੋਰ ਲਾਲ ਹੋ ਜਾਣਗੇ ਬਾਪੂ ਜੀ ਨਹੀਂ ਕੋਈ ਗੱਲ ਅਸੀਂ ਤੁਹਾਡੇ ਅਸੀਂ ਤੁਹਾਡੇ ਪੁੱਤਾਂ ਬਾਪੂ ਅਜੀ ਤੁਹਾਡੇ ਪੁੱਤ ਬਾਪੂ ਜੀ ਅਸੀਂ ਤੁਹਾਡੇ ਪੁੱਤ ਆ ਉੱਪਰ ਜਰਨ ਉੱਪਰ ਡੇਕ ਪਾਉਂਗੇ ਇਹ ਕਹਿੰਦਾ ਇਹ ਘਰ ਪਾਉਂਦੇ ਕਿ ਪੌੜੀ ਕੋਲੇ ਖੜ ਦੇ ਕੇ ਆਣਾ ਬਾਪੂ ਜੀ ਆਓ ਆਓ ਆਓ ਚਲੋ ਸ੍ਰੀ ਸਾਹਿਬ ਵੀ ਕਪੜੇ ਵੀ ਤਾਂ ਦੇ ਉੱਤੇ ਪੂਰੇ ਨਹੀਂ ਹੈਗੇ ਪਰ ਇਹਨਾਂ ਨੇ ਆਪਣੀ ਜਿਹੜੀ ਐਸਾ ਹਾਲਾਤ ਦੇ ਵਿੱਚ ਜ਼ਿੰਦਗੀ ਜਿਉਣ ਦੀ ਜੇਦਾ ਉਹ ਅੱਜ ਵੀ ਨਹੀਂ ਛੱਡ ਰਹੇ ਅੰਟੀ ਤੁਸੀਂ ਵੀ ਕਹੋ ਇਹਨਾਂ ਨੂੰ ਮੜਾ ਜ ਆਖੇ ਲੱਗਣਗੇ ਸਾਡੇ ਆਜਨੇ ਕਾਹਦੇ ਵਾਸਤੇ ਕੀ ਨਾ ਸਰ ਸਾਹਿਬ ਜੀ ਮੈਂ ਇਹ ਬੱਤੀ ਨਾ ਕਰਨਾ ਮੈਨੂੰ ਆ ਜਾਈਏ ਮਾਰਾ ਗਿਆ ਤੇ ਪੁੱਤਰਾ ਆਣਗੇ ਤੁਹਾਨੂੰ ਕੀ ਜੱਟਿੰਗ ਕਰਨੀ ਨਹੀਂ ਦੱਸਿਆ ਦੱਸਿਆ ਤੇ ਦੱਸਿਆ ਤੇ ਫਿਰ ਪਹਿਲਾਂ ਜੁੜੀ ਜਾਂਦਾ ਸਮਝੇ ਚੱਲ ਹੈ ਆ ਵੀ ਅੱਗੇ ਬਾ ਤੂੰ ਆਪਣੀ ਦੁਕਾਨ ਕੋਈ ਨਾ ਨਹੀਂ ਮੈਂ ਕਿਹ ਕਰ ਕੋ ਕੰਮ ਨਹੀਂ ਬੀਚ ਹੇ ਤੇਰਾ ਕੋਈ ਤੇਰਾ ਕੋਈ ਮਤ ਤੂੰ ਚਲਾ ਜਾ ਨਾ ਲੈ ਕਮਾਲ ਹੋ ਗਈ ਤੇਰੀ ਆਲੀ ਯਾਰ ਕੋਈ ਨਾ ਬਾਬੂ ਗਲਤੀ ਮaaf ਵਾਲੀ ਕੀ ਗੱਲ ਯਾਰ ਮੈਂ ਕਹਾਂ ਮੈਂ ਬਾਪੂ ਨੇ ਭਰਾ ਨੇ ਮੇਰਾ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਕੋਈ ਲਿੰਕ ਨਹੀਂ ਕੋਈ ਸਤਨਾਮ ਸਿੰਘ ਨੇ ਮੈਂ ਕਹਾਂ ਹੰਜੀ ਜੀ ਸਾਹਿਬ ਲਿੰਕ ਨਹੀਂ ਜਾਣਕਾਰੀ ਬਾਪੂ ਬਾਪੂ ਜੀ ਕਿਸੇ ਬਾਪੂ ਨਹੀਂ ਕਿਉਂ ਗੱਲ ਮਾਰਨਾ ਮੈਂ ਆਪਣੇ ਘਰ ਮੈਂ ਆਪਣੇ ਕਿੱਦੀ ਮੰਨ ਦੇ ਉੱਤੇ ਇਹਨਾਂ ਦੇ ਛੱਟ ਲੱਗੀ ਹੋਈ ਆ 1984 ਦਾ ਉਹ ਸਮਾਂ ਜਦੋਂ ਇਹਨਾਂ ਨੇ ਆਪਣੀ ਨੌਕਰੀ ਤੱਕ ਛੱਡਤੀ ਅੱਜ ਕਿਹੜੇ ਹਾਲਾਤ ਦੇ ਵਿੱਚ ਸਖੰਡਰ ਚ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹਾਂ ਜੀ ਕਿਹੜੇ ਹਾਲਾਤ 1984 ਦੇ ਉਹ ਜ਼ਖਮ ਇਹਨਾਂ ਦੇ ਹਜੇ ਵੀ ਦਿਲਾਂ ਦੇ ਉੱਤੇ ਅੱਲੇ ਨੇ ਹਜੇ ਵੀ ਇਹਨਾਂ ਦੇ ਦਿਲਾਂ ਦੇ ਉੱਪਰ ਉਹਨਾਂ ਜ਼ਖਮਾਂ ਦੀ ਸਾਟਾ ਜਿਹੜੀ ਸਰਜਰੀ ਆ ਹਜੇ ਵੀ ਪਰ ਅੱਜ ਇਸ ਹਾਲਾਤ ਦੇਖ ਕੇ ਬਾਪੂ ਜੀ ਨੂੰ ਬਹੁਤ ਦੁੱਖ ਲੱਗ ਰਿਹਾ ਵੀ ਸਾਡਾ ਸਿਸਟਮ ਕਿੱਥੇ ਚਲਾ ਇਨੇ साल बीत ਗਏ ਕਿਸੇ ਨੂੰ ਪਤਾ ਹੀ ਨਹੀਂ ਕਿਤੇ ਵੀ ਇੱਥੇ ਇੰਨਾ ਦੇ ਹਾਲਾਤ ਚ ਇੱਕ ਬੰਦਾ ਰਹਿੰਦਾ ਵਾ ਸਾਡਾ ਫਰੀडम ਆਫ ਸਪੀਚ ਤਾਂ ਖਤਮ ਕੀਤਾ ਜਾ ਰਿਹਾ ਜਿਹੜਾ ਕੁਝ ਅਸੀਂ ਬੋਲਦੇ ਆਂ ਜੇ ਕਿਤੇ ਗਲਤ ਬੋਲੇ ਸਰਕਾਰਾਂ ਦੇ ਉਲਟ ਪਰਚੇ ਤੱਕ ਹੋ ਜਾਂਦੇ ਆ ਪਰ ਇੱਥੇ ਆ ਕੇ ਕਹਿਣਗੇ ਜੀ ਇਹ दोगली ਨੀਤੀ है जड़ी ਇਹਦੇ करके ਸਾਡੇ ਆਹਾ ਹਾਲਾਤ ਬਣੇ ਹੋਏ ਨੇ ਅੱਜ ਬਾਪੂ ਜੀ ਦੀ सेवा कर ਕਰ ਸਕੀਏ ਬਾਪੂ ਜੀ ਦੀ ਅਸੀਂ ਸੰਭਾਲ ਕਰ ਸਕੀਏ ਇਹ ਸਾਰੇ ਅਰਦਾਸ ਕਰਿਓ ਜੀ ਫਰੋਜਪੁਰ हैं जी ਪਹੁੰਚੇ नगर ਜੀ ਕੰਬੋਜ बापू ਮਹੱਲੇ ਚ ਬਾਪੂ ਜੀ ਨੂੰ ਇਸੇ ਤਰੀਕੇ ਮਨਾ ਕੇ ਸਮਝਾ ਕੇ ਵੜਿਆ ਘਸਰ ਪਰ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾਵਾਂਗੇ सरदार ਅਰਦਾਸ ਕਰਿਓ जी ਰਜਿੰਦਰ सेवा ਜੀ ਦੀ ਸੇਵਾ ਸੰਭਾਲ ਅਸੀਂ कौम ਸਕੀਏ ਜਿਹੜਾ ਉਹਨਾਂ ਨੇ ਕੌਮ ਦੀ ਖਾਤਰ ਇਡਾ ਤਿਆਗ ਕੀਤਾ ਉਦੋਂ 1984 ਦੇ ਵਿੱਚ ਉਹਨਾਂ ਨੇ ਜੌਬ ਛੱਡੀ ਆ ਆਪਣੀ ਨੌਕਰੀ ਛੱਡੀ ਆ ਉਹ ਆ ਸਮਾਂ ਜਿਹੜਾ ਮਾਲ ਦੇ ਵਿੱਚ ਬਤੀਤ ਕਰ ਸਕਣ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਨੇ ਬਾਪੂ ਜੀ ਬਸ ਸਾਡੀਆਂ ਇੰਨੀਆਂ ਕਿ ਬੇਨਤੀਆਂ ਵਿਵਾਦ ਕਰਨੀ ਕਰਨੀ ਕਰੋ ਕਰੋ ਹਾਂਜੀ ਉਹੀ ਗੱਲ ਨਹੀਂ ਕੋਈ ਆ ਯਾਰ ਤੂੰ ਯਾਰ ਚੱਲ ਬਾਪੂ ਬਹੁਤ ਟਾਈਮ ਹੋ ਗਿਆ ਗੱਲਾਂ ਕਰਦੇ ਬਹੁਤ ਛੱਡ ਬਾਪੂ ਚੱਲ ਚੱਲੀਏ ਬਾਸ ਹੱਤ ਚਲੋ ਆਓ ਬਾਪੂ ਚਲਾ ਆ ਬਾਪੂ ਤੇਰੇ ਪੁੱਤਾਂ ਆ ਜਾ ਆ ਗਾਉਂ ਤੋਂ ਮੇਰੇ ਆ ਜਾ ਚਲ ਆ ਜਾ ਬਾਪੂ ਆਇਆ ਨਹੀਂ ਗਾਉਂ ਤੋਂ ਮਾੜਾ ਕੱਟਾ ਪੈ ਗਿਆ ਠੀਕ ਆ ਬਾਪੂ ਮੇਰਾ ਬਾਈ ਅੰਦਰ ਪੈ ਗਿਆ ਬਾਪੂ ਇੱਕ ਚਿੰਤਾ ਨਹੀਂ ਕਰਨੀ ਕੋਈ ਗੱਲ ਨਹੀਂ ਉਹ ਕਿਧਰ ਗਿਆ ਪਾਈ ਕੋਈ ਗੱਲ ਨਹੀਂ ਆਪਾਂ ਨਾਮ ਬੋਲਦਾ ਰਾਮ ਬੈਠ ਬਾਪੂ ਗੱਡੀ ਬੈ ਜਾ ਬਾਪੂ ਗੱਡੀ ਉਹ ਬਾਪੂ ਜੀ ਕੀ ਕਰ ਬੱਚੇ ਦਾ ਡੇਕ ਕਮਾ ਲਓ ਬਾਪੂ ਕੋਈ ਨਹੀਂ ਆਪੜੀ ਬਾਪੂ ਚੱਲੋ ਉਹ ਚੱਲੋ ਬੈਠ ਬੱਚ ਨਾਲ ਬੈ ਅੰਦਰ ਕਾਹੇ ਪਏ ਨਹੀਂ ਬਾਬੂ ਹੀ ਕਰਦੇ ਆ ਬਾਬੂ ਤਾਲਾ ਲਾ ਕੇ ਆਵਾਂਗੇ ਤੁਹਾਡਾ ਮੈਂ ਬੁਰੀ ਨਾਮ ਨਾਲ ਕੋਈ ਗੱਲ ਨਹੀਂ ਠੀਕ ਹੈ